ਹਾਂਜੀ ਪਾਜੀ ਭਵਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਜੋ ਤੁਸੀਂ ਅੱਜ ਡਿੱਪੂ ਦੇ ਉੱਪਰ ਸਮਰਥਨ ਕਰ ਰਹੇ ਹੋ ਜੋ ਕਿਸ ਤਰ੍ਹਾਂ ਦਾ ਕਾਰਗੁਜ਼ਾਰੀ ਹੋ ਰਹੀ ਹੈ ਕੰਮ ਜੀ ਉਹ ਕਨਕ ਸਾਰੀ ਦੇ ਰਹੇ ਆ ਬੜੀ ਤਲਕਾਈ ਹੋ ਰਹੀ ਠੀਕ ਹੈ ਕੋਈ ਟਾਲ ਮਾੜੀ ਗੱਲ ਕਿਸੇ ਤਰ੍ਹਾਂ ਦਾ ਸੁਣਨ ਚਾਇਆ ਵੀ ਕਿਸ ਤਰ੍ਹਾਂ ਦੀ ਕੱਟ ਦਿੱਤੀ ਜਾ ਰਹੀ ਸੀਗੀ ਡਿੱਪੂ ਵਾਲਿਆਂ ਵੱਲੋਂ ਕੀ ਕੀ ਕਹੋਗੇ ਪਹਿਲਾਂ ਜੋ ਮਰਜ਼ੀ ਹੋ ਗਿਆ ਸਾਨੂੰ ਨਹੀਂ ਹੁੰਦਾ ਰਹਾ ਸਾਡੀ ਨਿਗਰਾਨੀ ਹਟੋ ਜਗਾ ਉਹ ਸਾਰਾ ਰਿਵਿਊ ਹੋਏਗਾ ਜੇ ਕੋਈ ਪਛਾਣੀ ਹੋਏ ਜੇ ਨਾਲ ਬਰੇ ਠੀਕ ਕੀ ਕਹਿ ਰਹੇ ਸੀ ਅਸੀਂ ਇਹ ਗੱਲ ਕਹਿਣਾ ਤੇ ਕਈਆਂ ਨੂੰ ਤਾਂ ਕਿੰਨੀ ਅਸੀਂ ਲੈ ਕੇ ਜਾਂਦੇ ਰਹੇ ਵੀ ਉਹਦਾ ਪੈਸੇ ਚੱਕੀ ਵੱਡੇ ਸੀਗੇ ਅੱਧੀਆਂ ਪੈਸੇ ਵਾਲੀ ਜੀ ਠੀਕ ਹੈ ਜੀ ਤੇ ਪਹਿਲਾਂ ਲੰਦੇ ਸੀ ਕੋਲ ਖੜ ਕੇ ਪੂਰੀ ਪੂਰੀ ਜਿੰਨੀ ਵੀ ਉਹ ਨਹੀਂ ਬਣਦੀ ਆ ਉਹਦਾ ਅਸੀਂ ਚਵਾ ਰਹੇ ਪਹਿਲਾਂ ਪੂਰੀ ਦੀ ਮਰੀ ਉਹਨੇ ਕਿਸੇ ਨਾਲ ਨਾਲ ਖੜੇ ਫੋਨ ਆਇਆ ਸੀ ਥੋੜੀ ਪਹਿਲਾਂ ਪ੍ਰੋਬਲਮ ਹੋ ਰਹੀ ਹੈ ਤੇ ਤਾਂ ਕਰਕੇ ਮੁੱਕ ਜਾਣਾ ਠੀਕ ਕੋਈ ਪ੍ਰੋਬਲਮ ਨਹੀਂ ਧੰਨਵਾਦ ਓਕੇ ਉਹਨਾਂ ਦਾ ਬੈਰੀ ਕੋਲੋਂ ਤੇ ਕੱਲੇ ਨਾ ਨਾ ਤੇਰਾ हां जी मैडम ਤੁਹਾਨੂੰ ਜੋ ਕਣਕ ਮਿਲ ਰਹੀ ਹੈ ਜੋ ਡਿੱਪੂ ਤੇ ਕਣਕ ਮਿਲ ਰਹੀ ਹੈ ਕਿਸ ਤਰ੍ਹਾਂ ਤੁਹਾਨੂੰ ਪੂਰੀ ਮਿਲ ਰਹੀ ਹੈ ਹਾਂ ਜੀ ਹਾਂ ਜੀ ਹਾਂ नहीं ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ ਨੋ ਨੋ ਨੋ ਹਾਂ ਜੀ जी ਜੀ ਮੈਡਮ ਤੁਸੀਂ ਕੀ ਕਹਿਣਾ ਚਾਹੋਗੇ ਜੀ ਪੂਰੀ ਮਿਲਦੀ ਹੈ ਜੀ ਠੀਕ ਹੈ ਔਰ ਆਪ ਮੈਸੇਜ ਕਰਕੇ ਦੱਸ ਦਿਓ ਸੋ ਸਾਡੇ ਸਾਡੇ ਨਾਲ ਮੌਜੂਦ ਨੇ ਜੋ ਡਿੱਪੂ ਹੋਲਡਰ ਨੇ ਹਾਂ ਜੀ ਭਾਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਤਰਮਿੰਦਰ ਸਿੰਘ ਜੀ ਹਾਂ ਜੀ ਤਰਮਿੰਦਰ ਸਿੰਘ ਜੀ ਕੀ ਕਹੋਗੇ ਜੋ ਪਤਾ ਕਈਆਂ ਦਾ ਕਹਿਣਾ ਠੀਕ ਮਿਲ ਰਹੀ ਚਾਰ ਬੰਦੇ ਕਹਿ ਰਹੇ ਨੇ ਘੱਟ ਮਿਲ ਰਹੀ ਆ ਜੀ ਸਾਰਿਆਂ ਆ ਪੁੱਛੋ ਪਹਿਲਾਂ ਤੋਂ ਬਾਅਦ ਮੈਂ ਜਵਾਬ ਦਵਾਂਗਾ ਹੋਈ ਆ ਸਾਰਾ ਪਰੇਸ਼ਾਨੀ ਕੋਈ ਦਿੱਕਤ ਨਹੀਂ ਆ ਰਹੀ ਪਤਾ ਤਾਂ ਮਤਲਬ ਅੱਗੇ ਅਸੀਂ ਆ ਪਰਚੇ ਕਟਦੇ ਸੀ ਜੀ ਇਹ ਪਰਚੇ ਕਟਦੇ ਆ ਆਪ ਤੋ ਰਹੇ ਨੇ ਮੈਨੂੰ ਮੈਨੂੰ ਦਿੱਕਤ ਆ ਰਹੀ ਹੈ ਪਰਚੇ ਦੇ ਵੀ ਨਿਗਰਾਨੀ ਆਪ ਰੱਖਣੀ ਪੈ ਰਹੀ ਹੈ ਔਰ ਕਲੈਕਟਿਵ ਜਿਹੜੀ ਨਿਗਰਾਨੀ ਮੈਨੂੰ ਆਪ ਰੱਖਣੀ ਪੈਣੀ ਜੇ ਮੇਰੀ ਕਣਕ ਘਟ ਗਈ ਜਾਂ ਵੱਧ ਗਈ अच्छा जी वेक्टर साहब ਤਾਂ کھڑے ਨਿਖੜੇ ਨੇ ہاں جی ਠੀਕ ਹੈ ہاں جی ਚੈਨ ਦਾ ਭਾਅ ਦੋ ਤਿੰਨ ਮੈਂਬਰ ਹੋਣੀ ਠੀਕ ਹੈ ਜੀ ਜੀ ਇਕੱਲੇ ਇਕੱਲੇ ਮੈਂ ਬਨੂ ਪੁੱਛ ਸਕਦੇ ਹੋ ਜੀ ਜੀ ਇਕੱਲੇ ਇਕੱਲੇ ਮੈਂ ਬਨੂ ਪੁੱਛੋ ਜੀ اچھا ਠੀਕ ਠੀਕ ਹੈ ਜੀ ਸਾਨੂੰ ਵੀਰ ਜੀ ਕਣਿ ਪੂਰੀ ਮਿਲਦੀ ਹੈ ਔਰ ਸਾਨੂੰ ਫੋਨ ਤੇ ਇਹਨਾਂ ਦਾ ਮੈਸੇਜ ਆ ਜਾਂਦਾ ਗਰੁੱਪ ਨੂੰ ਮੈਸੇਜ ਆ ਜਾਂਦਾ ਜੀ ਜੀ ਜੀ ਜੀ ਤੁਸੀਂ ਇਸ ਟਾਈਮ ਆ ਕੇ ਪਰਤ ਤੱਕ ਆ ਕੇ ਆਪਣੀ ਕੰਮ ਲੈ ਤੁਸੀਂ ਇੱਥੋਂ ਦੀ ਡਿਪੋ ਫੋਲਡਰ ਤੋਂ ਠੀਕ ਹੈ ਠੀਕ ਹੈ ਹਾਂ ਜੀ ਮਾਤਾ ਜੀ ਕੀ ਕਹੋਗੇ ਜੋ ਤੁਹਾਨੂੰ ਕਣਕ ਪੂਰੀ ਮਿਲ ਰਹੀ ਹੈ ਜੀ ਹਾਂ ਜੀ ਹਾਂ ਜੀ ਇੱਕ ਮਿੰਟ ਰਕਾ ਕੱਟੇ ਵੀ ਬੰਦ ਨਾਲ ਜ਼ਿੰਮੇਵਾਰੀ ਇਹ ਨਾਲ ਹੋ ਤੇ ਅਸੀਂ ਮੇਰਾ ਖੁਦ ਬਣਾ ਲਾ ਸਾਡਾ ਖਾਲੇ ਕੀ ਤੁਹਾਨੂੰ ਜੀ ਕਿ ਅਸੀਂ ਇਹ ਜਿਹੜੀ ਤੁਲਾਈ ਆ ਤੁਲਾਈ ਵੀ ਇਹ ਜਿਹੜੇ ਮੰਦੇ ਲੈਣੇ ਨੇ ਉਹ ਆਪ ਹੀ ਅੰਦਰੋਂ ਕੱਟਾ ਖਿੱਚ ਕੇ ਲਵਲਦੇ ਨੇ ਆਪ ਹੀ ਉਹਦੇ ਉੱਤੇ ਤਰਵਾਈ ਕਰਦੇ ਨੇ ਉਹ ਦੇਖਣ ਵੀ ਨਹੀਂ ਆ ਜੀ ਗੱਡੀ 'ਚ ਵੀ ਰਖਾਵੇ ਕੰਡੇ ਤੱਕ ਤਾਂ ਲੈ ਕੇ ਜਾਵੇ ਨਾ ਕੰਡੇ ਤੱਕ ਆ ਮਤਲਬ ਸਾਰੀ ਚੱਕਰ ਜਣਾ ਅੰਦਰ ਜ਼ਿੰਮੇਵਾਰੀ ਉਹਨਾਂ ਦੀ ਆ